ਇਰੇ ਸੌ ਕੀ ਕਸੂਸੀ ਫਰਮੇਸ਼ ਦੁਆ ਬੇਗਨਰ ਘਰ ਸਰਗੋਦਾ ਗੁਰੂ ਜਰ ਸੌ ਖਸੂਸੀ ਉਹਨ ਕੀ ਪਰਜੋਰ ਫਰਮੇਸ਼ ਤੇ ਪਰਦੇ ਵਸਲਾਂ ਦੇ ਤੋੜ ਨਿਭਾਵੰਦੇ ਬੰਦੇ ਚੰਗੀਆਂ ਨਸਲਾਂ ਦੇ ਹਰੋਈ ਥਿਓ ਤੋੜ ਚੰਗੀਆਂ ਨਸਲਾਂ ਦੇ ਨਵੇਂ ਨਸ਼ੇ ਤੇ ਨਾ ਲਾ ਠੀਕ ਕੀਕ ਵਧਿਆ ਸਰਕ ਦੇ ਆਵੇਂ ਹਾਂ ਸਿਕਦੀਆਂ ਅੱਖੀਆਂ ਨੂੰ ਦਾਰ ਕਰਾਵੇ ਹਾ ਲੇ ਜੋ ਸਿੱਕਦੀਆਂ ਅੱਖੀਆਂ ਨੂੰ ਦੀਦਾਰ ਕਰਾਵੇ ਹਾ ਨੰਮੇ ਨਸ਼ੇ ਤੇ ਨਲਾ ਲਾ ਇੰਜ ਠੀਕ ਵਦਿਆ ਪਿਆਰ ਦੇ ਪਾ जेटी की वदियां तुझसे की थी नहीं वफा इन जेटी की वदियां प्यार देना कित्ते इतसैत पर मुल्क ते यो हे हे हे रहने मुखलिस प्यार मुल्क ते कित्ते इतसैत पर मुल्क ते बड़ी भोकी ये संसार यो 인제 티클 te तोड़े ये भावण काही नहीं yeah! Yeah! कदर प्यार की पावन काही नहीं यासर तोड़े